ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਠੀਕ ਠਾਕ ਹੋ ਤੁਸੀਂ ਸਮਾਂ ਨਹੀਂ ਬਣਦਾ ਕਈ ਵਾਰ ਤਾਂ ਟਰਾਈ ਕਰ नहीं ਸੀ ਮੈਂ ਤੁਹਾਡੇ ਵੱਲ ਵੇਖ ਕੇ ਜਾਂ ਵੀਰਾਂ ਦੇ ਕਮੈਂਟ ਵੇਖ ਕੇ ਤਾਂ ਗੱਲ ਹੀ ਵਾਲਿਆਂ ਨੇ ਮੀਟਿੰਗ ਕੀਤੀ ਹੈ ਨਾ ਇਹ ਮਾਰਚ ਦਾ ਕੱਢਣਗੇ ਔਰ ਇਹਦੇ ਵਿੱਚ ਇੱਕ ਹੋਰ ਕੀ ਕਹਿੰਦੇ ਹੁੰਦੇ ਨੇ ਕਲਾਈਮੈਕਸ ਕਹਿੰਦੇ ਹੁੰਦੇ ਨੇ ਟਰਨਿੰਗ ਪੁਆਇੰਟ ਪਤਾ ਨਹੀਂ ਕੀ ਐ ਤੋ ਹੋਰ ਆਇਆ ਕੋਈ ਕਹਿੰਦਾ ਜਲੰਧਰ ਕੱਢਾਂਗੇ ਕੋਈ ਕਹਿੰਦਾ ਅੰਮ੍ਰਿਤਸਰ ਕੱਢਾਂਗੇ ਮੈਂ ਕਹਿੰਦਾ ਵੀ ਤਗੜੇ करनाल तो ਹਰਿਆਣੇ ਤੋਂ ਪਟਿਆਲਾ ਤਾਂ ਹੈ ਹੀ ਐ ਫਤਿਹਗੜ੍ਹ ਸਾਹਿਬ ਫਤਾਂ ਤੋਂ ਰਾਜਪੁਰੇ ਤਾਂ ਮੇਰੇ ਵੀਰ ਭਰਾ ਮਿਲਣਾ ਹੈਗਾ ਹੀ ਨੇ ਫੋਨ ਬੜੇ ਆ ਗਏ ਭਾਈ ਸਾਹਿਬ ਹੁਣ 29 ਨੂੰ ਕਿੱਥੇ ਇਕੱਠੇ ਹੋਣਾ ਕੀ ਹੋਣਾ ਹੁਣ 29 ਦੀ ਤਿਆਰੀ ਫੁੱਲ ਰੱਖਿਓ ਅਸੀਂ एक ਵਾਰੀ गल ਜਰੂਰ ਕਰਾਂਗੇ ਉਹਨਾਂ ਦੇ ਨਾਲ ਵੀ ਕੀ ਹੁਕਮ ਹੈ ਐਵੇਂ ਤਾਂ ਪਰੋਸਾ ਹੈ ਉਹਨਾਂ ਨੇ ਕਿਹਾ ਮੇਰੀ ਫੋਰਸ ਲੱਗੀ ਹੋਏਗੀ ਪੂਰੀ ਮੈਂ ਨਹੀਂ ਨਿਕਲਣਾ ਵਾਂਗਾ ਪਰ 29 ਤਰੀਕ ਨੂੰ ਆਪਾਂ ਆਪਣੀ ਤਿਆਰੀ ਰੱਖਣੀ ਹੈ ਬਸ ਇਹ ਗੱਲ ਛੋਟੇ ਭਰਾ ਦੀ ਤੁਹਾਡਾ ਮੈਨੂੰ ਕੋਈ ਜਥੇਦਾਰ ਨਾ ਸਮਝੋ ਨਾ ਮੈਂ ਹੈਗਾ ਨਾ ਸਾਡੀ ਔਕਾਤ ਨਾ ਸਾਡੇ ਕਰਮ ਨੇ ਨਾ ਸਾਡਾ ਆਪਕ ਤਿਆਰੀ ਆਪਣੀ ਫੁੱਲ ਰੱਖਣੀ ਹੈ ਜਿਹੜੇ ਵੀਰ ਨੇ 29 ਅਪ੍ਰੈਲ ਨੂੰ ਵੈਸੇ ਮੈਂ 26 ਨੂੰ ਤੁਹਾਨੂੰ ਕਨਫਰਮ ਕਰ ਦਾਂਗਾ ਪਰ ਜਿਹੜੇ ਵੀਰ ਕਈ ਵਾਰ ਸਭ ਨਾਲ ਫੋਨ ਤੇ ਗੱਲ ਨਹੀਂ ਹੁੰਦੀ ਕਈ ਵਾਰ ਕਿਸੇ ਦਾ ਫੋਨ ਚੁੱਕਿਆ ਨਹੀਂ ਜਾਂਦਾ ਕਈ ਵਾਰ ਕੁਝ ਵੀ ਹੋ ਸਕਦਾ ਹਾਲਾਤ ਕਿਦਾਂ ਦੇ ਵੀ 29 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਬਣ ਸਕਦੇ ਨੇ ਕਿਸਤਾਂ ਦੇ ਵੀ ਬਣ ਸਕਦੇ ਨੇ ਮੇਰੀ ਵੀ ਅਰੈਸਟ પા ਸਕਦੇ ਨੇ ਕੁਝ ਵੀ ਹੋ ਸਕਦਾ पर जे ਕੋਈ ਇਦਾਂ ਦੀ ਗੱਲ ਹੁੰਦੀ ਆ ਤਾਂ 29 ਅਪ੍ਰੈਲ ਨੂੰ ਆਪਣੀ ਪੂਰੀ ਤਿਆਰੀ ਰੱਖਿਓ ਪੂਰੀ ਫੁੱਲ ਤਿਆਰੀ ਤੇ ਉਹ ਤਿਆਰੀ ਸ੍ਰੀ ਦੂਖ ਨਵਾਰਨ ਸਾਹਿਬ ਗੁਰਦੁਆਰਾ ਸਾਹਿਬ ਆ ਉੱਥੇ ਆਪਾਂ ਇਕੱਠ ਰੱਖਣਾ ਆਪਣਾ ਫਾਈਨਲ ਤੁਹਾਨੂੰ ਮੈਂ 26 ਤਰੀਕ ਨੂੰ ਕਰੂੰਗਾ ਜਾਂ 27 ਤਰੀਕ ਨੂੰ ਕਰੂੰਗਾ ਪਰ ਤੁਸੀਂ ਆਪਣਾ ਕੌਮੀ ਫਰਜ਼ ਸਮਝ ਕੇ ਪੰਥਕ ਪੰਥ ਸਮਝ ਤਿਆਰ ਵਰ ਤਿਆਰ ਸਮਝ ਗਏ ਜੇ ਤੁਹਾਡੇ ਕੋਲ ਕੋਈ ਡਾਂਗ ਛੋਟਾ ਹੈ ਲਿਆਓ ਆਪਣੇ ਸ਼ਸਤਰ ਧਾਰਿਓ ਜੋ ਤੁਸੀਂ ਜਿਵੇਂ ਰਹਿੰਦੇ ਹੋ ਤੇ ਆਪਣਾ ਤਿਆਰ ਵਰ ਤਿਆਰ ਹੋ ਕੇ ਜੋ ਤੁਹਾਨੂੰ ਦਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਗੱਤਕ ਦਿੱਤੀਆਂ ਨੇ ਤਿਆਰ ਵਰ ਤਿਆਰ ਹੋ ਕੇ ਆਪ ਜੀ ਨੇ ਪਹੁੰਚਣਾ ਮੈਂ ਫਿਰ ਬਾਰ-ਬਾਰ ਕਹਿ ਰਿਹਾ ਵੀ ਸਾਨੂੰ ਕੋਈ ਵਡਿਆਈ ਨਹੀਂ ਹੈ ਐਸਐਸਪੀ ਨਾਨਕ ਸਿੰਘ ਦੀ ਇਹ ਉਹਨਾਂ ਦੀ ਮਿਹਨਤ ਆ ਉਹਨਾਂ ਨੇ ਆਪਣਾ ਨਾਮ ਕਮਾਇਆ ਜਿਹੜਾ ਵਚਨ ਕਰਦੇ ਨੇ ਉਹ ਆਪਣੇ ਵਚਨਾਂ ਤੇ ਲਗਭਗ ਪੂਰੀ ਉਤਰਦੇ ਨੇ पर कई बार ਸੈਂਟਰ ਦਾ ਦਬਾਅ ਪੈ ਜੇ ਅਫਸਰਾਂ ਦੇ ਕੁਝ ਹੋ ਜੇ ਅਫਸਰ ਹੀ ਮਜਬੂਰ ਹੋ ਜਾਂਦੇ ਨੇ ਤੇ ਸੈਂਟਰ ਬੰਦਰਾਂ ਦੀ ਆ ਤੁਹਾਨੂੰ ਪਤਾ ਹੀ ਆ ਮੈਂ ਕੀ ਕਹਿਣਾ ਚਾਹੁੰਦਾ ਹਾਂ ਅੰਦਰ ਆ ਕੇ ਬੋਲਣ ਕਿ ਇਹ ਹਿੰਦੂ ਸਿੱਖ ਦਾ ਮੁੱਦਾ ਇਹਨੇ ਬਣਾਇਆ ਹੋਇਆ ਆ ਪਰ ਜਿਹੜੀ ਲੜਾਈ ਲੜਨੀ ਆ ਇਹਨਾਂ ਨੂੰ ਪਤਾ ਨਹੀਂ ਵੀ ਲੜਨੀ ਕਿਹੜੀ ਲੜਾਈ ਆ ਜੋ ਲੜੀ ਜਾਂਦੇ ਆ ਮਰੀ ਜਾਂਦੇ ਆ ਸਾਡਾ ਸਾਰਾ ਪੰਜਾਬ ਜਿਸ ਦਿਨ ਹallelujah ਹallelujah ਕਰਨ ਲੱਗ ਗਿਆ ਲੰਡਾ ਕਹਿੰਦਾ ਮਾਲਵਾ ਬਚਿਆ ਸੀ ਮਾਲਵਾ ਵੀ ਸ਼ੁਰੂ ਹੋ ਗਿਆ ਪੂਰਾ ਹੁਣ ਤੇ ਫਿਰ ਉਸ ਦਿਨ ਲੜ ਲਿਓ ਮਰ ਲਿਓ ਜਿਹੜਾ ਕਰਨਾ ਤਨ ਵੇਖਿਆ 77 ਗਿਰੋਵ ਹੋ ਗਿਆ ਵੀ ਕੀ ਹੋ ਗਿਆ ਅਸੀਂ ਕੀ ਕਰਨਾ ਚਾਹੁੰਦੇ ਸੀ ਤੇ ਕੀ ਕੀ ਹੋ ਗਿਆ ਜੋ ਮੇਰੀ ਨਿਮੇਕ 43 1197 ਮੇਰਾ ਨੰਬਰ ਆ ਨਹੀਂ ਮੇਰੇ ਕੋਲ ਬਹੁਤ ਹੀ ਕਈ ਵਾਰ ਵੈਸੇ ਤਾਂ ਲੱਗ ਮੈਂ ਫੋਨ ਆਪ ਸੁਣਦਾ ਬਹੁਤ ਘੱਟ ਚਾਂਸ ਹੁੰਦਾ ਜਿਹੜਾ ਵੀਰ ਵੀਡੀਓ ਬਣਾ ਰਿਹਾ ਮੇਰਾ ਬੱਚਾ ਇਹ ਸੁਣ ਲੇ ਇਦਾਂ ਮੈਂ ਸੁਣਦਾ WhatsApp ਤੇ ਮੋਸਟਲੀ ਅਪਲਾਈ ਕਰਨ ਦੀ कोशिश ਕਰਦਾ ਕੋਸ਼ਿਸ਼ ਕਰਦਾ ਰਹਿਣਾ ਕੋਈ ਵੀ ਗੱਲਬਾਤ ਹੋਵੇ ਤਾਂ ਜਰੂਰ ਸਾਂਝੀ पर ਲਿਓ ਪਰ 29 ਤਰੀਕ ਦੀ ਤਿਆਰੀ ਜਿਹੜੀ ਆ ਜਰੂਰ ਰੱਖਿਓ 26 ਨੂੰ ਜਾਂ 27 ਨੂੰ ਤੁਹਾਨੂੰ ਕਾਲ ਜਿਹੜੀ ਆ ਦੇ ਦਿੱਤੀ ਜਾਏਗੀ ਜੇ ਮੈਨੂੰ ਕੁਝ ਹੁੰਦਾ ਹੈ ਕੁਝ ਵੀ ਹੁੰਦਾ ਹੈ ਕਿਉਂਕਿ ਇਹ ਮਸਲਾ ਕੋਈ ਛੋਟਾ ਮੋਟਾ ਨਹੀਂ ਹੈਗਾ ਇਹ ਗੱਲ ਧਿਆਨ ਚ ਤਾ ਕੋਈ ਛੋਟੀਆਂ ਗੱਲਾਂ ਨੇ ਕੋਈ ਵੱਡੀਆਂ ਗੱਲਾਂ ਨਹੀਂ ਹੈਗੀਆਂ ਇਹ ਇਹ ਨੋਰਮਲ ਗੱਲਾਂ ਨੇ ਤਾਂ ਤੁਸੀਂ ਸਾਰਿਆਂ ਨੇ ਜਿਹੜਾ ਹੈ ਦੂਖ ਨਵਾਰਨ ਸਾਹਿਬ ਜਿਹੜਾ ਤੁਸੀਂ ਸਾਰਿਆਂ ਨੇ ਪਹੁੰਚਣਾ ਹੀ ਪਹੁੰਚਣਾ ਹੈ ਤੇ ਜੇ ਪੁਲਿਸ ਤੇ ਰੋਕੇ ਰੱਖਿਆ ਚੜ੍ਹਦੀ ਕਲਾ ਨਾ ਰੁਕੇ ਪੁਲਿਸ ਕੋਲੋਂ ਐਤਾ ਰੋਕ ਨਾ ਤੇ ਕੋਈ ਗੱਲ ਨਹੀਂ ਚੂਕਰ ਅਜਹਮਾ ਹਿਲਤੇ ਦਰਗੁਜਸਤ ਹਲਾਲ ਅਸਬੁਰਦਨ ਬਾਸ਼ ਮਸ਼ੀਦ ਦਸਤ ਕਖੰਡ ਬਹੰਡੰ ਖਲਦਲ ਖੰਡੰ ਅਤਰਣ ਮੰਡੰ ਬਰਬੰਡੰ ਵੋਈ ਡਾਂਡਿਆ ਖੰਡੰ ਤੇਜ ਪ੍ਰਚੰਡੰ ਜੋਤ ਭਾਨ ਪਰੰ ਸੋ ਸੰਤਾ ਕਰਨ ਦੁਰਮਤ ਦਰਨਨ ਕੇਲ ਬਕ ਹਰੰੰਗਾਸਰਨ ਜੈ ਜੈ ਕਾਰਨ ਸੇਸ਼ਟ ਉਬਾਰਨ ਮਨ ਪਰਤ ਪਾਰਨ ਜੈ ਤੇਗਨ ਆਸ ਕਿਰਪਾਨ ਖੰਡੋ ਖੜਗ ਤੂਪਕ ਤਬਰ ਅਰ ਤੀਰ ਸਹਿਫ ਸੁਰੋਹੀ ਸਹਿਤੀ ਆਇਆ ਹਮਾਰੇ ਪੀਰ ਤੇ ਉਸ ਦਿਨ ਸਾਡੇ ਪੀਰ ਜਿਹੜੇ ਸਾਡੇ ਕੰਮ ਆਉਣਗੇ ਅਸੀਂ ਲੜਨਾ ਨਹੀਂ ਚਾਹੁੰਦੇ ਅਸੀਂ ਕਦੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ ਪਰ ਇਹ ਸ਼ੁਰੂਆਤ ਕਰਦੇ ਨੇ ਐਂਡ ਫਿਰ ਆਪਾਂ ਆਪ ਲਾਵਾਂਗੇ ਤੇ ਉਸ ਦਿਨ ਕੁਝ ਕੁ ਮੈਂ ਸਾਰਿਆਂ ਨੂੰ ਇਹ ਕਹਿੰਦਾ ਪਰ ਕੁਝ ਕੁ ਵੀਰੇ ਪ੍ਰਾਨ ਕਰਕੇ ਆਏ ਵੀ ਆਪਾਂ ਘਰੇ ਨਹੀਂ ਮੁੜਨਾ ਉਦੋਂ ਤੀਨ ਨੂੰ ਫਿਰ ਜੇ ਨਾਲ ਇਹ ਪਰਸ਼ ਕਰਤਾ ਤੇ ਉਦੋਂ ਇਹ ਪ੍ਰਾਨ ਕਰਕੇ ਆਜੇ ਵੀ ਆਪਾਂ ਫਿਰ ਘਰੇ ਨਹੀਂ ਮੁੜਨਾ ਉਦੋਂ ਪ੍ਰਤੀ ਇਧਰਿਕ ਨੂੰ ਬਸ ਕਾਮਾਰ ਪਾਰ ਤੱਕ ਰੱਖਿਓ ਸਾਰੇ ਉਹਨੇ ਕਹਿੰਦਾ ਤੇ ਹੈ ਹੀ ਇੱਕ ਦਿਨ ਕੋਈ ਗੱਲ ਨਹੀਂ ਗੁਰੂ ਸਾਹਿਬ सेवा ਲੈ ਲੈ ਤੋ ਤਗੜੇ ਰਹੋ ਇੰਨੀਆਂ ਚ ਬੇਨਤੀਆਂ ਪ੍ਰਵਾਨ ਕਮੈਂਟਾਂ ਦੇ ਜਵਾਬ ਮੈਂ ਨਹੀਂ ਦੇ ਸਕਾਂਗਾ ਕਿਉਂਕਿ ਦਜਾ ਵੀਰ ਮੇਰਾ ਮੋਬਾਈਲ ਫੜ ਕੇ ਲਾਈਵ ਤੇ ਚੱਲ ਰਿਹਾ ਹਾਂ ਮੈਨੂੰ ਮਾਫ ਕਰਦੇ ਹੋ ਕੋਈ ਵੀ ਗੱਲ ਬਾਤ ਹੈ 99141 11397 ਸੋਖਾ ਤਰੀਕਾ ਹੋਰ ਹੈ ਨੰਬਰ ਦਾ ਮੇਰਾ ਚਿੱਤੇ ਰੱਖਣਾ 99143 ਇਹ ਨਾਰਮਲ ਹੈ ਅੱਗੇ ਯਾਦ ਰੱਖਣਾ 1 13 9 7 ਹੇ ਵਾਹਿਗੁਰੂ 1 13 9 7 ਇਹ ਮੇਰਾ ਫੋਨ ਨੰਬਰ ਹੈ 11397 1397 ਧੰਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ